आप ਗੱਲ ਮਤਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੋਂ ਬਾਅਦ ਆਪਾਂ 365 ਡੇਜ਼ ਦਾ ਵਲੌਗ ਜਿਹੜੇ ਲੈ ਕੇ ਚਲਦੇ ਆ ਉਹ ਮੈਨੂੰ ਲੈ ਕੇ ਜਾਣ ਤੋਂ ਪਹਿਲਾਂ ਮੇਰੀ ਚਹਾਵਾ ਤਾਂ ਭਰਾ ਲਓ ਓ ਹੋ ਹੋ ਹੋ ਭੁੱਲ ਗਿਆ ਸੀਗਾ ਸੱਚ ਟਾਇਰ ਚ ਹਵਾ ਵੀ ਘਟਾ ਆਪਾਂ ਉਥੋਂ ਹਵਾ ਵੀ ਪਰਾਉਣੇ ਆ ਹਾਂ ਮੇਰਾ ਕਿੱਥੇ ਖਿਆਲ ਆਉਦਾ ਤੁਹਾਨੂੰ ਔਰ ਇੱਕ ਅਮਾਂ ਚ ਬਿਜ਼ੀ ਰਹਿੰਦੇ ਹੋ ਆ ਅਨਿਆ ਦਿੱਦ ਨੂੰ ਨਮਾਵਾਂਗੇ ਵੀ ਉੱਤੇ ਜਾ ਕੇ ਇਹਨੂੰ ਆਪਾਂ ਨਮਾਉਣਾ ਵੀ ਆ ਪ੍ਰੋਪਰ ਤਰ੍ਹਾਂ ਤੇ ਚਲੋ ਗੇਟ ਖੋਲਦੇ ਆਂ ਤੇ ਆਪਾਂ ਚੱਲਦੇ ਆਂ ਉਸਤੇ ਜਿਹੜੀ ਹੈਗੀ ਆ ਕੋਣੀ ਲੱਭਦੀ ਵੀ ਦੁਕਾਨ ਵੀ ਜਿੱਥੋਂ ਆਪਾਂ ਇਹਦੀ ਹਵਾ ਭਰਾਈਏ ਤੇ ਵੇਖਦੇ ਆਂ ਚਲੋ ਜਿੱਥੇ ਦੁਕਾਨ ਮਿਲਦੀ ਫਿਰ ਆਪਾਂ ਇਹਦੀ ਹਵਾ ਭਰੋਣੇ ਆ ਆਹ 1000 ਤੇ 480 ਸਬਸਕ੍ਰਾਈਬਰ ਹੋਇਆ ਯਾਰ ਵਧਾ ਦਿਓ 1k ਤੱਕ ਕਰੋ ਉਸ ਤੋਂ ਬਾਅਦ ਹੀ ਫਿਰ ਆਪਾਂ ਅੱਗੇ 10k ਤੱਕ ਦਾ ਤੁਹਾਨੂੰ ਕਵਾਂਗੇ ਪਰ ਚਲੋ ਪਹਿਲਾਂ ਇਹਨੂੰ ਹਵਾ ਭਰਾਈਏ ਟਾਇਰ ਦੇ ਵਿੱਚ ਤੇ ਫਿਰ ਅੱਗੇ ਆਪਾਂ ਜਾ ਕੇ ਮਿਲਦੇ ਆਂ ਆ ਸਾਡੇ ਮੁਕਸਰ ਸਾਹਿਬ ਦਾ ਆ ਗਿਆ ਸੰਧੂ ਹਸਪੀਟਲ ਤੇ ਆਪਣੇ ਕਰਨ ਓਏ ਸੰਧੂ ਹਸਪੀਟਲ ਨਾਲ ਤਾਂ ਆ ਕੇ ਦੁਕਾਨਾਂ ਕੀ ਹਵਾ ਭਰਾਂ ਲੈ ਹਾਂ ਹਾਂ ਲੈ ਆ ਰਹੀ ਦੁਕਾਨ ਕਿਉਂ ਤੁਹਾਨੂੰ ਆਪਣੇ ਨੇ ਦੱਸਦੇ ਇੱਥੋਂ ਪ੍ਰੋਬਲਮ ਇਹ ਰਿਹਾ ਟਾਇਰ 'ਚ ਹਵਾ ਜਲਦੀ ਜਲਦੀ ਜਲਦੀ ਜਲਦੀ ਜਲਦੀ ਜਲਦੀ ਚਲੋ ਆਪਾਂ ਇੱਥੋਂ ਭਰੌਣੇ ਹਵਾ ਫਿਰ ਅੱਗੇ ਚੱਲਦੇ ਆਂ ਇਹ ਕਿੰਨੀ ਗੱਲ ਓਕੇ ਮਿੱਤਰੋ ਪੰਜੀ ਸੇਵਾ ਇੱਕ ਟਾਇਰ ਚ ਭਰਾਈ ਆ ਦੇ ਚਲੋ ਵੀ ਧੰਨੋ ਦੇ ਵਿੱਚ ਵੀ ਆਪਾਂ ਹਵਾ ਭਰਾਲੀ ਹੁਣ ਖੁਸ਼ ਹੋ ਗਈ ਆ ਤੇ ਹੁਣ ਆਪਾਂ ਸਿੱਧਾ ਚੱਲਣਾ गर्मी बहुत ज्यादा हो ਹੋ ਗਈ ਆ ਉਹ ਦੇਖੋ ਇਹ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ एसी चैक ਤੁਹਾਨੂੰ ਦੇ ਏਸੀ ਵੀ ਚੈੱਕ ਕਰਾਉਣਾ ਏਸੀ ਚੈੱਕ ਕਰਨ ਤੋਂ ਬਾਅਦ ਹੀ ਜਿਹੜਾ ਆਪਾਂ ਏਸੀ ਚਲਾਵਾਂਗੇ ਤੇ ਤੁਹਾਨੂੰ ਇੱਕ ਚੀਜ਼ ਦੱਸਾਂ ਆਪਾਂ ਜਲਾਲਾਬਾਦ ਜਾਣ ਦਾ ਕਾਰਨ ਕੀ ਆ ਕਾਰਨ ਇਹ ਆ ਕਿ ਆਪਣੀ ਮਾਮੇ ਦੀ ਕੁੜੀ ਦਾ ਵਿਆਹ ਆਂ ਦਾ ਵਿਆਹ ਹੋਵੇ ਬਾਕੀ ਅੱਜ ਦਾ ਕੱਲ ਦਾ ਜਨਤਾ ਉਹ ਮਤਲਬ ਉਹ ਫੁੱਲੇ ਫੁੱਲੇ ਪੈਂਟਾ ਪਾ ਰਹੀ ਆ ਉਹਦਾ ਵੀ ਫੈਸ਼ਨ ਚੱਲੀ ਜਾਂਦਾ ਤੇ ਪਰ ਕੁੜਤਾ ਵਿਆਹਾਂ ਦਾ ਬਾਈ ਕੁੜਤਾ ਵਿਆਹਾਂ ਉਹ ਤੇ ਪਾਏ ਬਿਨਾ ਯਾਰ ਕਿੱਥੇ ਜਿੰਨੇ ਦਾਦਾ ਦਾ ਵਿਆਹ ਲੱਗਦਾ ਉਹ ਵੀ ਵਿਆਹ ਤੇ ਚਲੋ ਆਪਣਾ ਖਾਸ ਮਕਸਦ ਤਾਂ ਇਹੀ ਹੈ ਉੱਥੇ ਜਾਣ ਦਾ ਕਿਉਂਕਿ ਯਾਰ ਸਵਾਦ ਮੈਂ ਇਤੋਂ ਵੀ ਲੈਂਦਾ ਪਰ ਉੱਥੇ ਦੇ ਜਿਵੇਂ ਹੈਗੇ ਆ ਨਾ ਮੇਰੇ ਜਾਣਦੇ ਆ ਤੇ ਸਤਿ ਸ਼੍ਰੀ ਅਕਾਲ ਮਦਰਾ ਕੀ ਹਾਲ ਚਾਲ ਕਰਦੇ ਨੇ ਅਵੇ ਵੀਡੀਓ ਦੀ ਸ਼ੁਰੂਆਤ ਤੇ ਅੱਜ ਦੀ ਵੀਡੀਓ ਦੇ ਵਿੱਚ ਫੇਰ मस्ती ਸਾਡੇ ਜਵਾਕਾਂ ਦੀ ਮਸਤੀ ਦੇਖਣ ਨੂੰ ਮਿਲਦੀ ਹੈ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਜੋ ਆਪਾਂ ਨਹੀਂ ਕਿੱਥੇ ਹੈਲੋ दे। दीज़ा दीज़ा। कर ते आ किया। चोड़। <laughs> <है जा> दे हांजी ਹਾਂਜੀ ਇਹ ਕੀ ਤੁਸੀਂ ਕੀ ਕਰ ਰਹੇ ਹੋ ਇਹ ਸਾਡੇ ਪੁਲਿਸ ਸਟੇਸ਼ਨ ਆ ਰਿਹਾ ਪੁਲੀਸ ਦੀ ਰਿਪੋਰਟ ਤਾਂ ਹੈ ਅੱਛਾ ਪੁਲਿਸ ਰਿਪੋਰਟ ਲਿਖਾ ਰਹੇ ਹੋ अच्छा हेलो सच्ची गए चेन्नई जैसी खवाली कर जन है हैं इंस्पेक्टर साहब खड़े ने <laughs> ओ कौन है ओ कौन है वो भी उसी वही है अच्छा नहीं होन इथे तुसी लिख ही रहे हो okay. बंद <laughs> और बढ़िया बढ़िया कर दी बिक्की बनाई जाने आ पार्क को मकायसी इथे ਲੈ ਕੇ ਜਾਣਾ ਚਾਹੇ ਮਾਰ ਚੱਲ ਉਵੇਂ ਕਰ ਲੈ ਹੈਲੋ ਕਰ ਦੇ ਬਈ ਆ ਰਾਂਝਾ ਸਾਡਾ ਇਹ ਸਾਡਾ ਰਾਂਝਾ ਕੀ ਹੈ ਰਾਂਝਾ ਰੋਈ ਅੰਨਾ ਤੂੰ ਬਾਜੀ ਬਈ ਕੱਢਿਆ ਕਰ ਕਿੱਥੇ ਚੱਲੇ ਹੁਣ ਇਹਨੂੰ ਲੈ ਕੇ ਉਹਨੂੰ ਲੈ ਕੇ ਚੱਲਾਂ ਮੈਂ ਪਟਿਆਲਾ ਹਸਪਤਾਲ ਬਤ ਕਿਉਂ ਹਾਂ ਕਿਉਂਕਿ ਆਦੀ ਅੱਖਾਂ ਬੜੀ ਖਰਾਬ ਹੈ ਕਿਉਂ ਅੱਖਾਂ ਨ ਕਰਦਾ ਇਹ ਤੁਸੀਂ ਸਾਰੇ ਦੇਖ ਕਰੋ ਮਾਲਵਾ ਬੈਲ ਜ਼ੋਨ ਲੇਕ ਇਨ ਡਿਸਕ੍ਰਿਪਸ਼ਨ ਹਾਂ ਕੀ ਕਰ ਲਿਓ ਕੀ ਕਰ ਲਿਓ ਨੋਟ ਕਰ ਲਿਓ ਪੱਕੀ ਗੱਲ ਹੈ ਚਲ ਠੀਕ ਆ ਆ ਬੜਾ ਆ ਬੜਾ ਗੰਦਾ हेलो गाइस आज फोन आज ना असी खेलन लग गए फुटबॉल तुसी कोगे कि की असी तो पहला ही खेल ली है पर असी खेलना है सिंपल वाली आ देखो भाई सारे है लगो हेलो ਚਲੋ ਹੁਣ ਸਟਾਰਟ ਕਰਦੇ ਹਾਂ 90 ਆਮਾ ਤੇ ਲਾਈਕ ਨਹੀਂ ਵਿਊਰ ਵਿਊਰ ਆ ਵੀ ਵਿਊਰ ਵੇਖ ਆ ਵੀ 3412 ਨਹੀਂ ਐਸਮੀਨ ਲਾਈਕ ਵਿਚਾਰੇ ਨਹੀਂ ਦੇਣੇ ਮੇਰੇ ਸਿੰਪਲ ਦੀ ਯਾਦ ਮੇਰੀ ਗੱਲ ਹੈ ਕਿ ਆਪ ਹੈਲੋ ਯੂ ਮੇਡੀ ਇਸਕੇ ਅਗੇ ਬੋਲਨੇ ਆਂ ਔਰ ਰੁਕ ਜਾ ਰੁਕ ਜਾ ਇੰਨੇ ਕਮਾਣਾ ਦੀ ਗੱਲ ਹੈ ਮੇਡੀ ਬੋਲਨੇ ਤੇ ਆ ਆ ਓਏ ਦੇਖ ਐਸਮੀਨ ਓਏ ਨਹੀਂ ਆ ਮਾ ਕੀ ਆਪਾ ਤੋਂ ਮੰਗੇ ਬਈ ਇਸੇ ਕਾਰਨ ਸੀ ਉਹ ਵੀਡੀਓ ਵਿੱਚ ਵੀ ਰਿਕਾਰਡ ਹੋ ਗਏ ਬਈ ਰਿਵਾਈਡ ਕਰੋ ਰਿਵਾਈਡ ਹਾਂ ਤੇ ਚਲ ਬਈ ਤੁਸੀਂ ਦੇਖ ਲੈ ਆ ਜੀ ਦੋ ਨੋਟ ਨਹੀਂ ਹੋ ਸਕਦੇ ਕਿਉਂ ਤੁਹਾਡਾ ਦੋ ਨੰਬਰ ਨਹੀਂ ਪਾਇਆ ਹੋਇਆ ਹੈ ਦੇਖ ਕਿਉਂ ਹਾਂ ਹਾਂ ਅੱਬੇ ਯਾਰਾ ਸਾਡੇ ਦੋ ਦੀ 3 ਸਾਡੇ ਬਾਕੀ ਸਾਰਿਆਂ ਦੀ ਬਾਈ ਅਸੀਂ ਨਾ ਚਲੋ ਕਿਹਾ ਬਾਈ ਮੈਂ ਕੰਪਨੀ ਦਾ ਮੈਂ ਬੰਦੇ ਦੱਸਣਗੇ ਪਾਉਂਦੇ ਮੇਰੀ ਟੀਮ ਨੂੰ ਆਏ ਹੋਏ ਹੋਏ ਹੋਏ ਚੱਲ ਸੁਣਾ ਚੱਲ ਸੁਣਾ ਚੱਲ ਸੁਣਾ ਹਾਲੀਵੁੱਡ ਦੀਪ ਤੇ ਸਿਮੋਡੇ ਆਦੇ ਸੁਣੇ ਬਾਲੀਵੁੱਡ ਨੇ ਨੇੜੇੋਂ ਗੋਣਾ ਵੀ ਤੇਰੇ ਰਿਕਸ਼ੇ ਚੰਗੇ ਦੇ ਚੱਲ ਗਏ ਸੀ ਕਿਸੇ ਤੋਂ ਡਰਦੇ ਸੀ ਉਹਨਾਂ ਦਾ ਬਣਾ ਮੁੰਡੇ ਹਾ ਹਾ ਬੋਲੋ ਉਹ ਤੇਸੀ ਜਗੀ ਤੇ ਟਰੈਕ ਤੇ ਵੀ ਤੇ ਸਰਕਤ ਚੱਲਦੇ ਚੱਕਰਾਂ ਦੇ ਵਜਦੇ ਬਰਾਉਂ ਮੁੰਡੇ ਬਰਾਉਂ ਮੁੰਡੇ ਹੋ ਕੱਪਾ ਓਹੋ ਅੱਗੋਂ ਬੱਤ ਆ ਤੂੰ ਉਹ ਪਾਪੇ ਦੀ ਜੀ ਤੂੰ ਨਾ ਲਾਈ ਪਸੀ ਨਾ ਰਤਰੰਗੀ ਨਚੂ ਬਸ਼ਕੀਰ ਕੱਪਾ ਚਕੀਰ ਨਗਰ ਲੱਤ ਮੀਂਹ ਕੌਣ ਸੁਣੋ ਨਾ ਡਿੱਗ ਪਾਣਾ ਸ਼ੇਰ ਤੇ ਵਿਖਾ ਐ ਹੋ ਜਾਣੀ ਕੁਤਰੀ ਫਿਰ ਚੰਗੀ ਐ ਵੀਰੇ ਹੋਛ ਅਸੀਂ ਟੀਮਾਂ ਬਣਾ ਲਿਆ ਇਹ ਤੇ ਮੈਂ ਤੇ ਆ ਕਿੰਨੇ ਆ ਫੋਟੋ ਦਿਖਾਉਣੀ ਐ ਨਹੀਂ ਇਹ ਮਛੀਰਾਂ ਦੇ ਤੁਹਾਡੀ ਨਹੀਂ ਆਹ ਚੱਲ ਐ ਬਈ ਅਰਨਦਿਆ ਯਾਵਾਦ ਸੁਣਾਉਂਦਾ ਜਮੈ ਨੂੰ ਮਾਰ ਕੇ ਓਏ ਨਾ ਨਾ ਤੇਰੇ ਨਾਲ ਯੋਗ ਨਹੀਂ ਤੇ ਕੀ ਬਾਤ ਤੂੰ ਇਹ ਬੋਲੋ ਬੋਲਣ ਵਾਸਤੇ ਅੱਜ ਤੱਕ ਕੀ ਬੋਲੀਆ ਸੋ ਨਾ ਗਾਣਾ ਹੁਣ ਕੀ ਬੋਲ ਨਹੀਂ ਸਕਦਾ ਕੀ ਮੇ ਕੋਲ ਮੈਨੂੰ ਇੰਗਲਿਸ਼ ਕਿਹਨਾ ਆਂਦਾ ਦੱਸਨਾ ਮਟੀਨੋ ਗਰੋਵਿੰਗ ਆ ਨਹੀਂ ਜੱਤੇ ਇਹ ਪਹਿਲੇ ਹੀ ਆ ਗਈ ਦੱਸਨਾ ਆਪੇ ਦੇ ਟੌਕਸਿਕ ਆਰ ਆਫ ਰੈਸ਼ੀ ਇਜ਼ ਐਂਡ ਸੋ ਰੂਇਡ ਆਲ ਇਜ਼ ਨੈਗੇਟਿਵ ਆ ਨੀਡ ਯੂ ਫਰੈਂਡ ਬਟ ਨਾਟ ਟੂਕ ਮਰ ਇਜ਼ੀ ਹਮ ਦਾ ਹੋ ਗਿਆ ਆਪ ਮੇਕ ਯੂ ਵਿਲ ਹੋ ਗਿਆ ਦੱਸਨਾ ਕੱਲ ਹੁਣ सुना, क्या ਬਾਤ ਐ ਕੀ ਬਾਤ ਲਗਾ ਕੀ ਬਾਤ ਲਗਾ ਹਾਂ ਕੀ ਬਾਤ ਲਗਾ ਕੀ ਬਾਤ ਆ ਵੇ ਜੱਟਾ ਹਾਂ ਉਸਨਾ ਕੀ ਬਾਤ ਜੱਟਾ ਕੀ ਨਾਥੀ ਲੇਖ ਲਕਾਏ ਜਾਂਦੇ ਮਾਈਕੀ ਨਾਥੀ ਲੇਖ ਲਕਾਏ ਜਾਂਦੇ ਇਤਾਂ ਪਾਲੇ ਪਰਮ ਹੁੰਦੇ ਨੇ ਕੌਣ ਕਿਸੇ ਦਾ ਖੰਦਾਇ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾਇ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਇਹ ਜਦ ਤੇਰਾ ਜਲ ਟਪਟੂਗਾ ਤਾਂ ਪਤਾ ਸਾਡੇ ਵਾਂਗ ਛੱਡੂਗਾ ਤਾਂ ਪਤਾ ਲੱਗੂਗਾ ਦੇਰੇ ਨਾਲ मै ठीक हूँ